I have been ਏ ਇਹ ਕੋਈ ਵੀ ਛੋਰਾ ਤਰ੍ਹਾਂ ਦਾ ਕੋਈ ਖੇਡ ਨਹੀਂ ਸੀ ਜੀ ਬੈਸਿ ਭਰਾ ਇਕੱਠੇ ਹੋ ਜਾਂਦੇ ਸਾਰੇ ਤੇ ਫਨ ਕਰ ਲਿਆ ਤੇ ਨਹੀਂ ਨਹੀਂ ਨਹੀਂ ਗੱਲ ਹੋ ਰਹਾ